ਦੀ ਰਾਣਾ ਜੀ ਦੇ ਬਹੁਤ ਵਧੀਆ ਕੰਮ ਹੋਏ ਨੇ ਗਲੀਆਂ ਵਧੀਆ ਬਣੀਆਂ ਨੇ ਲਾਈਟਾਂ ਸੀਵਰੇਜ ਪਾਣੀ ਬਹੁਤ ਸਹੂਲਤਾਂ ਨੇ ਸਾਰੇ ਲੋਕ ਬਹੁਤ ਖੁਸ਼ ਨੇ ਤੇ ਸਾਡੀ ਬਹੁਤ ਸਪੋਰਟ ਕਰਦੇ ਆ ਤੇ ਅਸੀਂ ਇਹਨਾਂ ਦੇ ਇੱਕ ਪਰਿਵਾਰ ਵਾਂਗੂ ਹੀ ਹਾਂ ਦਾਲਰੀਏ ਸੰਜੇ ਕੁਮਾਰ ਮਿਸ਼ਰ ਜੀ ਮੈਂਤ ਮਹਿੰਦਰਾ ਜਿੰਦਾਬਾਦ ਸ੍ਰੀ ਮਾਹੀਤ ਮਹਿੰਦਰਾ ਜਿੰਦਾਬਾਦ ਸ੍ਰੀ ਪਰਮਹਿੰਦਰਾ ਜੀ ਜਿੰਦਾਬਾਦ ਰੇਖਾ ਜਿੰਦਾਬਾਦ ਸ਼ੇਖ ਹਾਰਣਾ ਜਿੰਦਾਬਾਦ ਪਾਏ ਨੰਬਰ 22 ਜਿੰਦਾਬਾਦ ਪਾਏ ਨੰਬਰ 22 ਜਿੰਦਾਬਾਦ ਜਿਹੜਾ ਦੀ ਸਾਨੂੰ ਬਹੁਤ ਦੇਰ ਤੋਂ ਉਡੀਕ ਸੀ ਸਾਡੇ ਨੌਜਵਾਨ ਦਿਲਾਂ ਦੀ ਧੜਕਣ ਸਾਡੇ ਅਜ਼ੀਜ਼ ਔਰ ਪੰਡਾਲਾ ਦੇਹਤੀ ਤੋਂ ਕਾਂਗਰਸ ਇੰਡੀਆ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਸ਼੍ਰੀ ਮੋਹਿਤ ਮਹਿਤਰਾ ਜੀ ਸਾਡੇ درمیان ਪਹੁੰਚ ਚੁੱਕੇ ਨੇ ਮੈਨੂੰ ਦੇ ਵਿੱਚ 22 ਇਹ ਆਖੇ ਮਾਰਦਾ ਜਿੱਤ ਯਕੀਨੀ ਹੈ ਉਹ ਵਿਜੇਸ਼ਰੀ ਦਾ ਤਿਲਕ ਦੇਖ ਦਫ਼ਤਰ ਇੱਕ ਦੀ ਸਰਫ ਉਹ ਦੇਖ ਹੈ ਅੱਜ ਇੱਥੇ ਥੋੜੀ ਦੇਰ ਪਹਿਲਾਂ ਤੇਰੇ ਘਰ ਤੂੰ ਆ ਤਾਂ ਸਾਡਾ ਮੋਹਤ ਮਿਲਦਾ ਕਰਦੇ ਵਾ ਦੇ ਇਸ ਤਰ੍ਹਾਂ ਦਾ ਕੋਈ ਦੋਸ਼ ਨਹੀਂ ਲਗਿਆ ਇਸ ਪਰਿਵਾਰ ਨੇ ਸਿਆਸਤ ਚ ਰਹਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ ਜੇ ਇਸ ਹਲਕੇ ਦੇ ਖਾਸ ਕਰਕੇ ਵਾਰਡ ਨੰਬਰ 22 ਦੇ ਵਿਕਾਸ ਦੀ ਗੱਲ ਕਰਾਂ ਤਾਂ ਵਿਕਾਸ ਸਾਦੇ ਸਾਹਮਣੇ ਹੈ ਸਰਕਾਰ ਦੀ ਲੜਦੰਦ ਖਾਸ ਪਰਮੰਧ ਕਰਨ ਦੇ ਨਾਲ-ਨਾਲ ਹਲਕੇ ਦੇ ਲੋਕਾਂ ਦੇ ਅਜਿਹੇ ਕਾਰਪਣਾਣ ਚ ਮਦਦ ਵੀ ਕੀਤੀ ਹੈ जिस ਨਾਲ ਉਹਨਾਂ ਨੂੰ ਕਣਕ ਤੇ ਹੋਰ ਚੀਜ਼ਾਂ ਮਿਲ ਸਕਣ ਸ਼੍ਰੀ ਮੋਹਿਤ ਜੀ ਨੇ ਸਾਡੇ ਸਭ ਨੂੰ ਵੱਡਿਆਂ ਵਾਲਾ ਸਤਿਕਾਰ ਦਿੱਤਾ ਹੈ ਇੱਕ ਬੱਚੇ ਦੀ ਤਰ੍ਹਾਂ ਤੇ ਹੁਣ ਸਾਡਾ ਵੀ ਇਹ ਫਰਜ਼ ਹੈ ਕਿ ਉਹਨਾਂ ਉਹਨਾਂ ਨੂੰ ਹੁਣ ਅਸੀਂ ਵੀ ਆਪਣਾ ਬੱਚਾ ਬਹੁਤ ਹੀ ਧੰਨਵਾਦ ਮੇਰੀ ਭੈਣ ਰੇਖਾ ਰਾਣਾ ਦਾ ਅਸੀਂ 스테ਜ ਨੂੰ ਲਗਭਗ 2 ਘੰਟੇ ਤੋਂ ਚਲਾ ਰਹੇ ਹਾਂ 2 ਘੰਟੇ ਤੋਂ ਮੈਂ ਸਿਰ ਨਵਾ ਕੇ ਇਹਨਾਂ ਮਾਤਾਵਾਂ ਨੂੰ ਨਮਨ ਕਰਦਾ ਜਿਹੜੇ ਕਿ 2 ਘੰਟੇ ਤੋਂ ਮੈਨੂੰ ਸਹਾਈਂ ਕਰ ਰਹੇ ਨੇ ਤੁਸੀਂ ਜਾਣਦੇ ਹੀ ਹੋ ਕਿ ਵਿਧਾਨ ਸਭਾ ਚੋਣਾਂ ਲਈ ਸਰਗਰਮੀਆਂ ਤੇਜ਼ ਹੋ ਗਈਆਂ ਹਨ ਤੇ ਇਹਨਾਂ ਚੋਣਾਂ ਵਿੱਚ आज साडे ਵਿਚਕਾਰ श्री ब्रह्महिन्द्रा जी दे परिवार दी नहीं ਸਗੋ ਸਾਡੇ ਪਟਿਆਲੇ ਦੀ ਸ਼ਾਨ 모हित ਮਹਿਿੰਦਰਾ ਜੀ ਪਹੁੰਚੇ ਹਨ ਅੱਜ ਅੱਜ ਹੀ ਨਹੀਂ ਇਸ ਸਾਡੇ ਇਸ ਇਲਾਕੇ अनेका ਵਾਰ ਆਏ ਹਨ ਪਟਿਆਲਾ ਦਿਹਾਤੀ ਵਿਧਾਨ ਸਭਾ ਹਲਕੇ ਦੀ ਇਸ ਵਾਰ ਨਿਵੇਕਲੀ ਗੱਲ ਇਹ ਹੈ ਕਿ पंजाब यूथ कांग्रेस ने उम्मीद प्रदान श्री मोहित मेहरा जी को कांग्रेस पार्टी वालों उम्मीदवार बनाया है वैसे ये असन लोड नहीं है ये मोहित जी उस परिवार चौहान जिस परिवार ने पिछले लगभग 30 सालों तो समाज बना के अपना चंगा नाम कमाया है इस परिवार मोरे श्रीstdcारियों श्री ब्रम महेंद्र जी कई बार विधानसभा चोणाजीत के वारजारत छन कैबिनेट मंत्री बने हें एहे इस परिवार का असर ही परवाज़ सी के श्री ब्रम जी लगातार बड़े मार्जिन नाल रहे महेंद्र ने मान शोहरत एवें नहीं खटी हर एक दे दुख सुख विच शरीक होना इस परिवार दा सुभा रहा है ते श्री ब्रह्म महिंद्रा जी वलो दर्शाए मार्ग नु ही मोहित महेंद्र जी ने अपना आदर्श बनाया है इस परिवार दे मन अंदर पटियाला दे हाती दे निवासियों प्रति बड़ा प्यार है मेनू याद आ रहा है कोरोना कारण पैदा होया ਇਸ ਸਮਾਂ ਜਦੋਂ ਇਸ ਹਲਕੇ ਦੇ अनेका ਲੋਕ ਜੋ ਲੋਕਡਾਊਨ ਕਰਕੇ ਸਮੇਂ ਦੀ ਰੋਟੀ ਤੋਂ ਮੁਤਾਜ ਹੋ ਗਏ ਸਨ ਤਾਂ ਸ਼੍ਰੀ ਬ੍ਰਹਮ ਮਹਿਿੰਦਰਾ ਜੀ ਤੇ ਸ਼੍ਰੀ ਮੋਹਿਤ ਮਹਿਿੰਦਰਾ ਜੀ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸਾਡੀ ਵਾਰਡ ਨੰਬਰ 22 ਮੇ ਸਮੁੱਚੇ ਦਿਹਾਤੀ ਹਲਕੇ ਤੇ ਉਹਨਾਂ ਵੀਰਾਂ ਪੈਣਾ जिनके होठों पे हंसी पांव में छाले होंगे जिनके होठों पे हंसी पांव में छाले करा भी कराई है ते भाजपा ने ते आज भी भी भाजपा का कसूर है उन आज तीजा आज मोदी वाला तीजा इंजन ने ना डबल इंजन सरकार ਤੀਜਾ ਇੰਜਨ ਅਮਰ ਸ਼ਾਹ ਜੀ ਆਏ ਸੀ ਉਹ ਸਾਰੇ ਰਸਤੇ ਰੋਕੇ ਹੋਏ ਸੀ ਤੇ ਮੈਨੂੰ ਲੱਗਦਾ ਉਹਨਾਂ ਨੂੰ ਪਤਾ ਲੱਗ ਗਿਆ ਹੋਣਾ ਕੱਠ ਬਹੁਤ ਹੈ ਤੇ ਮੋਹੇ ਤੇ ਰਸਤੇ ਰੋਕ ਦਈਏ ਪਰ ਪਿਆਰ ਇਹਨਾ ਆਪਣਾ ਨਾ ਤਾਂ ਆਪਣਾ ਕੋਈ ਰਸਤਾ ਰੋਕ ਸਕਦਾ ਹੈ ਨਾ ਆਪਣਾ ਕੋਈ फिर पतली गली लब के लब लमौंदे असी पहुंचे हैं ता, ता साथियों में लेट हो गया पर खैर कोई गल नहीं थैंक यू थैंक यू सब तो पैरा दा मैं मातावां दा धन्यवाद करता मेरे नौजवान साथी आए ने उन्ना दा धन्यवाद करता ਮੈਂ ਬਜ਼ੁਰਗਾਂ ਦਾ ਧੰਨਵਾਦ ਕਰਦਾ ਕਾਂਗਰਸ ਪਾਰਟੀ ਨੂੰ ਪਿਆਰ ਕਰਨ ਵਾਲਿਆਂ ਦਾ ਧੰਨਵਾਦ ਕਰਦਾ ਆਪਣੇ ਇਲਾਕੇ ਨੂੰ ਪਿਆਰ ਕਰਨ ਵਾਲੇ ਆਏ ਨੇ ਮੈਂ ਉਹਨਾਂ ਦਾ ਧੰਨਵਾਦ ਕਰਨਾ ਆਪਣੇ ਇਲਾਕੇ ਦੀ ਫਿਕਰ ਕਰਨ ਵਾਲੇ ਆਏ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਮੈਂ ਧੰਨਵਾਦ ਕਰਦਾ ਰੇਖਾ ਰਾਣਾ ਜੀ ਥੋੜਾ ਮੈਂ ਧੰਨਵਾਦ ਕਰਦਾ ਪ੍ਰਵੀਨ ਰਾਣਾ ਜੀ ਥੋੜਾ ਤੁਸੀਂ ਯੋਧੇ ਹੋ ਯੋਧੇ ਤੇ ਮੇਰਾ ਭਰਾ ਨਿਤਿਨ ਰਾਣਾ ਇਹ ਸਾਰਾ ਪਰਿਵਾਰ ਹੀ ਹੈ ਜਿਹੜਾ ਇਹ ਯੋਧਿਆਂ ਦਾ ਪਰਿਵਾਰ ਹੈ मैं ਧੰਨਵਾਦ ਕਰਦਾ ਜਤਿੰਦਰ ਜੀ ਪੱਪੂ ਮਿੱਤਰ ਜੀ ਸਾਡੇ ਰਾਜੂ ਵਰਮਾ ਸਾਹਿਬ ਸਾਡੇ ਮਹਿਲਾਵਾਂ ਦੀ ਸਾਡੀ ਟੀਮ ਕਿਉਂਕਿ ਅੱਗੇ ਹੋ ਕੇ ਆਪਣੇ ਇਲਾਕੇ ਨੂੰ ਸੰਭਾਲ ਰਹੀਆਂ ਨੇ ਸਾਡੇ ਸੋਨੂ ਮੈਡਮ ਜੀ ਬਲਬੀਰ ਸਿੰਧੂ ਜੀ ਰਵਿੰਦਰਪਾਲ ਜੀ ਅੰਸ਼ ਜੀ ਸਾਡੇ ਬੜੇ अपनी आवाज ਨਾਲ ਤੇ ਆਪਣੀ प्रेजेंस ਨਾਲ ਆਪਣੀ महक ਜਿਹੜੀ है ਔਰ ਛੱਡਦੇ ਨੇ ਸਾਡੇ ਪਰਮਾਨਾ ਸਾਹਿਬ ਮੈਂ ਧੰਨਵਾਦ ਕਰਦਾ ਨੀਲਨ ਜੀ ਦਾ जी ਜੀ ਦਾ ਰੋਹਿਲਾ ਸਾਹਿਬ ਦਾ ਸਾਡੇ ਡੋਲੀ ਆਂਟੀ ਦਾ ਬੈਠੇ ਨੇ ਚੁਮਚਾਉ ਦੇਖੋ ਇੱਥੇ ਤੇ ਮੈਂ ਸਾਰਿਆਂ ਦਾ तहे ਦਿਲੋਂ ਧੰਨਵਾਦ ਮਿਸਿਸ ਐਸ ਲਿਸਟ ਪਾਇ ਨਹੀਂ ਤੁਸੀਂ ਨਾਮ ਅੱਛਾ ਜਿਹਦਾ ਲਿਸਟ ਨਾਮ ਨਹੀਂ ਹੈ ਉਹਦਾ ਦਿਲ ਦੇ ਵਿੱਚ ਨਾਮ ਹੈ ਸਾਥਿਓ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਸਾਥਿਓ ਮੈਂ ਸਭ ਤੋਂ ਪਹਿਲਾਂ ਤਾਂ ਅੱਜ ਦੇਖੋ ਅੱਜ ਵਿਕਾਸ ਨੂੰ ਆਪਾਂ ਮੁੱਦਾ ਬਣਾਉਣਾ ਹੀ ਨਹੀਂ ਅੱਜ ਵਿਕਾਸ ਦੀ ਗੱਲ ਨਹੀਂ ਆਪਾਂ ਕਰਨੀ ਪਤਾ ਕਿਉਂ ਨਹੀਂ ਕਰਨੀ ਕਿਉਂਕਿ ਵਿਕਾਸ ਹੋ ਚੁੱਕਿਆ ਵਿਕਾਸ ਹੁੰਦਾ ਰਹਿਣਾ ਜਦ ਤੱਕ ਇਹ ਝੰਡਾ ਝੁਲਦਾ ਹੈ ਨਾ ਕਾਂਗਰਸ ਪਾਰਟੀ ਦਾ ਵਿਕਾਸ ਕੋਈ ਰੋਕਣ ਵਾਲਾ ਵਿਅਕਤੀ ਨਹੀਂ ਹੈ ਸਾਥੀਓ ਵਿਕਾਸ ਦੀ ਨਿਰੰਤਰਤਾ ਬਰਕਰਾਰ ਰਹਿਣੀ ਹੈ ਪਰ ਅੱਜ ਆਪਾਂ ਵਿਕਾਸ ਤੋਂ ਅੱਗੇ ਦੀ ਗੱਲ ਸੁਣਜੀਏ ਵਿਕਾਸ ਤੋਂ ਅੱਗੇ ਦੀ ਸੋਚੀ ਵੀ ਸਮਾਜ ਨੂੰ ਕਿਵੇਂ ਤਕੜਾ ਕਰਨਾ ਹੈ ਨੌਜਵਾਨਾਂ ਨੂੰ ਕਿਵੇਂ ਤਕੜਾ ਕਰਨਾ ਹੈ ਆਪਣੇ ਬਜ਼ੁਰਗਾਂ ਨੂੰ ਕਿਵੇਂ ਤਕੜਾ ਕਰਨਾ ਹੈ ਤੇ ਜਦ ਤੱਕ ਨੌਜਵਾਨ ਨਹੀਂ ਤਕੜੇ ਹੋਣਗੇ ਇਹ ਸਮਾਜ ਤਕੜਾ ਨਹੀਂ ਹੋਣਾ ਸਾਥੀਓ ਸੋ ਟਰਸਟ ਕਰ ਸਕਦੇ ਹਾਂ ਕਿ ਦੀ ਨੀਅਤ ਸਾਫ਼ ਫੈਸਲਾ ਆਪਾਂ ਕਰਨਾ ਭਾਜਪਾ ਦੀਆਂ ਗੱਲਾਂ ਤਾਂ ਕੀ ਕਰਨੀਆਂ ਖੈਰ ਪਿੰਡਾਂ 'ਚ ਨਾ ਭਾਜਪਾ ਨੂੰ ਕੋਈ ਸਮਰਥਨ ਮਿਲ ਰਿਹਾ ਨਾ ਪੰਜਾਬ ਕੋਈ ਸਮਰਥਨ ਦੇ ਰਿਹਾ ਇਸ ਲਈ ਉਹ ਆਊਟ ਆਫ ਕੁਐਸਚਨ ਹੈ ਉਹਨਾਂ ਨੇ ਸਮਾਜ ਨੂੰ ਵੰਡਣਾ ਹੀ ਹੈ ਉਹਨਾਂ ਨੇ ਵੱਡਾ ਪੌਣ ਦਾ ਕੰਮ ਕਰਨਾ ਆਪਣੇ ਸਾਹਮਣੇ ਹੀ ਹੈ ਸਾਰਾ ਕੁਝ ਉਹਨਾਂ ਨੇ ਪ੍ਰਾਈਵੇਟਾਈਜ਼ ਕਰਤਾ ਨੌਕਰੀਆਂ ਚਲੀਆਂ ਗਈਆਂ ਡੀਮੋਨਟਾਈਜ਼ੇਸ਼ਨ ਕਰਤੀ ਕਰੋਨਾ ਦੀ ਹੈਂਡਲਿੰਗ ਦੇਖੋ ਸੋ ਖੈਰ ਉਹਨਾਂ ਦੀ ਅੱਜ ਗੱਲ ਕਰਨ ਦੀ ਲੋੜ ਨਹੀਂ ਹੈ ਨਾ ਹੀ ਅਕਾਲੀ ਦਲ ਦੀ ਕਰਨ ਉਹ ਵਿਚਾਰਧਾਰਾ ਜਿਹਦਾ ਜਨਮ ਕਿੱਥੇ ਹੋਇਆ ਦਿੱਲੀ ਦੇ ਵਿੱਚ ਸੱਜਾ ਇਹ ਦਿੱਲੀ ਦੀ ਪਾਰਟੀ ਆਈ ਹੈ ਪਹਿਲਾਂ ਤਾਂ ਕਹਿੰਦੇ ਸੀ ਪਹਿਲਾਂ ਤੁਹਾਨੂੰ ਯਾਦ ਹੈ ਤੁਹਾਨੂੰ ਕੀ ਪਾ ਕੇ ਰੱਖਦੇ ਸੀ ਟੋਪੀਆਂ ਪਹਿਲਾਂ ਕਹਿੰਦੇ ਚਿੱਟੀ ਟੋਪੀ ਆਲੀ ਯਾਦ ਹੈ ਜੀ ਹੋਇਆ ਬਾਅਦ ਚ ਪਤਾ ਲੱਗਿਆ ਵੀ ਸੱਚੇ ਪੰਜਾਬ ਨੂੰ ਟੋਪੀ ਨਾਲ ਕਿਹੜਾ ਆਮ ਆਦਮੀ ਸਾਥੀ ਕੋਣ ਹੈ ਆਮ ਆਦਮੀ ਇਹਨਾਂ ਚ ਝਾੜੂ ਪਾਰਟੀ ਚ ਆਮ ਆਦਮੀ ਚ ਆਮ ਆਦਮੀ ਹੈ ਕੌਣ 361 ਕਰੋੜ ਦਾ ਮਾਲਕ ਹੈ ਇੱਕ ਵਿਅਕਤੀ ਜਿਹੜਾ ਮੋਹੱਲੀ ਤੋਂ ਕੈਂਡੀਡੇਟ ਹੈ ਸਭ ਤੋਂ ਖਾਸ ਆਦਮੀ ਕਿਹੜੀ ਪਾਰਟੀ ਚ ਆਮ ਆਦਮੀ ਆ ਸਾਰੇ ਆਉਂਦਾ तो कैंडिडेट काव इन दी परिभाषा कोई कांग्रेस तो बेहतर किसी नु नहीं तो बेहतर किसी ने नहीं होंगे तो आज आपा नु समझन लोड है कि ਆਪਾਂ ਦਿਸ਼ਾ ਕੀ ਨਿਰਧਾਰਿਤ ਕਰਨੀ ਹੈ ਕਿਹਦੇ ਹੱਥ ਆਪਾਂ ਪੰਜਾਬ ਦੀ ਵਗਲ ਦੌੜ ਦੇਣੀ ਹੈ ਕਿਹਦੇ ਹੱਥ ਆਪਾਂ ਪਟਿਆਲੇ ਦੇ ਹੱਤੀ ਦੀ ਨਮਾਇੰਦਗੀ ਦੇਣੀ ਹੈ ਅੱਜ ਮੈਨੂੰ ਇਸ ਗੱਲ ਦਾ ਮੈਂ ਤੁਹਾਨੂੰ ਦੱਸਣਾ ਚਾਹਨਾ ਅੱਜ ਕਹਿੰਦੇ ਸਾਫ਼ ਸੁਥਰੀ ਰਾਜਨੀਤੀ ਕਰ ਰਹੀ ਹੈ ਝਾੜੂ ਵਾਲੇ ਕਹਿੰਦੇ ਨੇ ਕੌਣ ਕਹਿੰਦਾ ਝਾੜੂ ਵਾਲੇ ਅੱਜ ਤੁਹਾਡੇ ਭਰਾ ਤੇ ਇੱਕ ਵੀ ਪਰਚਾ ਨਹੀਂ ਹੈ ਮੇਰੇ ਤੇ ਇੱਕ ਵੀ ਪਰਚਾ ਨਹੀਂ ਹੈ ਮੇਰੇ ਤੇ ਪਰ ਮੇਰੀ ਕੋਈ ਬਹੁਤ ਵੱਡੀ ਉਪਲਬਧੀ ਨਹੀਂ ਹੈ ਤਾੜੀਆਂ ਮਾਰਨਾਂ ਦੀ ਕੋਈ ਗੱਲ ਨਹੀਂ ਹੈ ਪਰ ਤੁਸੀਂ ਮਾਰੀਆਂ ਧੰਨਵਾਦ ਮੇਰੀ ਉਪਲਬਧੀ ਨਹੀਂ ਹੈ ਕਿ ਮੇਰੇ ਤੇ ਪਰਚਾ ਨਹੀਂ ਹੈ ਮੈਂ ਕਹਿਣਾ ਚਾਹਨਾ ਜਿਹੜੇ ਸਾਫ਼ ਸੁਥਰੀ ਰਾਜਨੀਤੀ ਦੀ ਗੱਲ ਕਰਦੇ ਨੇ ਝਾੜੂ ਪਾਰਟੀ ਉਹਨਾਂ ਦੇ ਕੈਂਡੀਡੇਟ ਤੇ ਕਿੰਨੇ ਪਰਚੇ ਨੇ ਸਾਥਿਓ ਇਹ ਪਤਾ ਜ਼ਰੂਰ ਲਵਾ ਲਿਓ ਇਹ ਪਤਾ ਜ਼ਰੂਰ ਲਵਾ ਰਹੇ ਹੋ ਮੈਂ ਤਾਂ ਆਪਣੀ ਜ਼ਿੰਦਗੀ ਵਧੀਆ ਆਪਾਂ ਜਿਉ ਰਹੇ ਆ ਪਰ ਸਾਫ਼ ਸੁਥਰੀ ਜੀਏ ਜ਼ਿੰਦਗੀ ਇੱਕ ਵੀ ਪਰਚਾ ਨਹੀਂ ਹੈ ਸਾਫ ਸੁਥਰੀ ਰਾਜਨੀਤੀ ਕਹਿੰਦੇ ਅਸੀਂ ਤਾਂ ਚੁੱਪਚਾਪ ਬੈਠੇ ਹਾਂ ਸਾਡੇ ਤਾਂ ਬਰਚਾ ਨਹੀਂ ਪਰ ਜਿਹੜਾ ਟਿੰਡੋਰਾ ਬੱਟਦੇ ਨੇ ਵੀ ਸਾਫ ਸੁਥਰੀ ਰਾਜਨੀਤੀ ਪਰਚੇ ਤਾਂ ਪਤੰਦਰੋਂ ਤੇ ਗੁੰਮਰਾਹ ਕਰ ਰਹੇ ਨੇ ਮੁਜੀਠੀ ਨੂੰ ਨਸ਼ਾ ਤਸਕਰ ਕਹਿਨ ਤਾਂ ਬਾਅਦ ਜਵਾਬ ਪੈਰਾ ਡਿੱਕੇ ਮਾਫੀ ਮੰਗ ਲਈ ਡਿੱਗੇ ਹੀ ਪੈਰਾ ਮੁਜੀਠਿਆ ਸਾਹਿਬ ਦੇ ਕਿ ਨਹੀਂ ਡਿੱਗੇ ਸਾਚੇ ਇਹ ਪੰਜਾਬ ਦਾ ਕਿਰਦਾਰ ਨਹੀਂ ਹੈ ਪੰਜਾਬ ਦੇ ਲੋਕ ਇਸ ਕਿਰਦਾਰ ਨੂੰ ਕੋ ਚੰਗਾ ਨਹੀਂ ਸਮਝਦੇ ਪੰਜਾਬੀ ਤਾਂ ਸਾਥੀਓ ਅੜਨਾ ਤੇ ਖੜਨਾ ਜਾਣਦਾ ਹੈ ਤੇ ਲੜਨਾ ਜਾਣਦਾ ਤੇ ਜੇ ਨਾ ਆਪਾਂ ਲੜਦੇ ਨਾ ਤੇ ਜੇ ਆਪਾਂ ਖੜਦੇ ਨਾ ਕਿਸਾਨੀ ਅੰਦੋਲਨ ਜਦੋਂ ਦੀ ਦਿੱਤ ਨਹੀਂ ਸੀ ਹੁੰਦੀ ਸਾਥੀ ਨਾਲੇ ਕਿਸਾਨਾਂ ਦੀ ਲੜਾਈ ਇਕੱਲਿਆਂ ਦੀ ਨਹੀਂ ਸੀ ਇਹ ਸਮੁੱਚੇ ਪੰਜਾਬ ਦੀ ਲੜਾਈ ਸੀ ਆਪਾਂ ਸਾਰਿਆਂ ਨੇ ਉੱਤੇ ਯੋਗਦਾਨ ਕਿੱਥੇ ਲੱਗੇ ਦਿੱਲੀ ਦੇ ਵਿੱਚ ਲੱਗੇ ਕਿਉਂ ਲੱਗੇ ਮੋਦੀ ਨੇ ਲਵਾਏ ਤਾਂ ਕਿ ਪੰਜਾਬ ਦਾ ਮਾਹੌਲ ਅਰਾਜਕਤਾ ਪੈਦਾ ਕਰ ਦੋ ਪੰਜਾਬ ਨੂੰ ਐ ਦਿਖਾ ਦੋ ਵੀ ਇਨਸਟੇਬਲ ਸਟੇਟ ਹੈ ਵੀ ਮੋਦੀ ਆ ਕੇ ਠੀਕ ਕਰ ਸਕਦਾ ਜਦੋਂ ਮੋਦੀ ਸਾਹਿਬ ਆਏ ਦੂਜਾ ਇੰਜਨ ਜਿਹਨੂੰ ਕਹਿੰਦੇ ਆ ਦੂਜਾ ਇੰਜਨ ਆਇਆ ਉਹ ਫਿਰੋਜ਼ਪੁਰ ਤੋਂ ਡਾਰੀ ਮਾਰ ਕੇ ਵਾਪਸ ਦਿੱਲੀ ਨੂੰ ਜਦੋਂ ਸਿਗਾ ਹੀ ਨਹੀਂ ਇਕੱਠ ਮੈਨੂੰ ਲੱਗਦਾ ਸਾਰੀ ਰੈਲੀ 'ਚ ਆਪਣੇ ਤੋਂ ਘੱਟ ਹੀ ਇਕੱਠ ਹੋਣਾ ਜਨਾ ਇੱਕ ਵਾਰਡ ਦਾ ਇਕੱਠ ਹੈ ਇਹ ਕਾਂਗਰਸ ਪਾਰਟੀ ਆਪਣਾ ਪਿਆਰ ਹੈ ਆਪਣੀਆਂ ਪਰਿਵਾਰਕ ਸੰਜਾਂ ਜੋ ਸਾਥੀਓ ਆਪਾਂ ਦਿਸ਼ਾ ਜਦੋਂ ਨਿਰਧਾਰਿਤ ਕਰਨੀ ਅੱਛਾ ਝਾੜੂ ਪਾਰਟੀ ਦਾ ਸੀਐਮ ਕੈਂਡੀਡੇਟ ਕੌਣ ਹੈ ਸਮਾਂ ਕਿਉਂਕਿ ਸਿਆਣਾ ਤਾਂ ਕੋਈ ਰਿਆ ਨਹੀਂ ਚੁਟਕਲੇ ਸੁਣਾਉਣ ਆ ਰਹੇ ਰਹਿ ਗਏ ਨਾ ਸਾਥੀਓ ਮਸਾ ਮੁੱਖ ਮੰਤਰੀ ਦਾ ਕੈਂਡੀਡੇਟ ਬਣਾਇਆ ਹੈ ਭਗਵੰਤ ਮਾਨ ਸਾਹਿਬ ਨੇ ਸਿਆਣੇ ਸਾਰੇ ਚਲੇ ਗਏ ਕਮਰ ਸੰਧੂ ਸਾਹਿਬ ਚਲੇ ਗਏ ਯੋਗਿੰਦਰ ਯਾਦਵ ਸਾਹਿਬ ਚਲੇ ਗਏ ਸਾਰੇ ਚਟਕਰੇ ਸਿਣਾਉ ਨਾਲੇ ਨੇ ਮਜ਼ਾਕ ਕਿਦਾ ਕਰਦੇ ਨੇ ਚਟਕਲਾ ਮਜ਼ਾਕ ਕਿਦਾ ਉਡਾਉਂਦੇ ਨੇ ਕਹਿੰਦੇ ਚੰਨੀ ਧਾਰਾਂ ਵੀ ਚੋ ਲੈਂਦਾ ਚੰਨੀ ਵੀ ਮੁੰਨ ਲੈਂਦਾ ਪਾਥੀਆਂ ਪੱਥ ਲੈਂਦਾ ਚੰਨੀ ਸਟੈਂਡ ਲਾ ਲੈਂਦਾ ਚੰਨੀ ਸਾਊਂਡ ਦਾ ਲੈਂਦਾ ਵੀ ਚੰਨੀ ਸਾਰਾ ਕੁਝ ਕਰ ਲੈਂਦਾ ਇਹ ਮਜ਼ਾਕ ਕੌਣ ਮਨਾਉਂਦਾ ਹੈ ਭਗਵੰਤਪਾਨ ਸਾਹਿਬ ਚਲੋ ਇੱਕ ਵਾਰ ਤਾਂ ਮਾੜਾ ਮਿੱਟਾ ਹਾਸਾ ਚਲੋ ਆ ਜਾਂਦਾ ਹੈ ਪਰੇ मजाक ਬਣਾਉਣਾਂ ਦੀ ਗਲਤੀ ਨਹੀਂ ਕੋਈ ਸਾਥੀਓ ਕਿਸੇ ਦੇ ਪਛੋਕੜ ਬਾਰੇ ਉਹ ਕਿੱਥੋਂ ਉੱਠ ਕੇ ਆਏ ਨੇ ਉਹ ਛੁਟਕਲੇ ਸੁਣਾ-ਸੁਣਾ ਕੇ ਮੁੱਖ ਮੰਤਰੀ ਦਾ ਉਮੀਦਵਾਰ ਬਣਿਆ ਸਾਡਾ ਚੰਨੀ ਕੰਮ ਕਰ-ਕਰ ਕੇ ਕਰ-ਕਰ ਕੇ ਰਗੜੇ ਖਾ-ਖਾ ਕੇ ਮੁੱਖ ਮੰਤਰੀ ਦਾ ਉਮੀਦਵਾਰ ਬਣਿਆ ਕੋਈ ਜੋ ਸਾਥੀਓ ਚੰਨੀ ਕਰ ਸਕਦਾ ਨਾ 100 ਦਿਨਾਂ 100 ਫੈਸਲੇ ਅਸਲ ਗੱਲ ਤਾਂ ਉਹ ਭਗਵੰਤਮਾਨ ਸਾਹਿਬ ਨਹੀਂ ਕਰ ਸਕਦਾ ਤੇ ਜੋ ਸ਼ਾਮ ਨੂੰ 6 ਵਜੇ ਤੋਂ ਬਾਅਦ ਭਗਵੰਤਮਾਨ ਸਾਹਿਬ ਕਰ ਸਕਦੇ ਨੇ ਉਹ ਸਾਡਾ ਚੰਨੀ ਨਹੀਂ ਸਾਥੀਓ ਕਰ ਸਕਦਾ ਸੋ ਆਪਾਂ ਦੇਖੋ ਮਾਹੌਲ ਟੁਟਕਣੇ ਵਾਲਾ ਬਣਾਤਾ ਇਹਨਾਂ ਨੇ ਇਹਨਾਂ ਨੇ ਸਿਆਸਤ ਦਾ ਮਿਆਰ ਬੜਾ ਥੱਲੇ ਡੇਗਤਾ ਸੋ ਆਪਾਂ ਫੈਸਲਾ ਕਰਨਾ ਆਪਾਂ ਚੰਨੀ ਨੂੰ ਅੱਗੇ ਕਰੀਏ ਆਪਾਂ चंगे ਲੋਕਾਂ अगे ਅੱਗੇ ਕਰੀਏ ਕੰਮ ਕਰਨ ਵਾਲਿਆਂ ਨੂੰ ਅੱਗੇ ਕਰੀਏ ਜੇ ਆਪਾਂ ਇੱਕੋ ਰੰਗ ਵਿੱਚ ਕਿਉਂਕਿ ਇਹਨਾਂ ਨੂੰ ਢੰਡਣਾ ਹੀ ਆਉਂਦਾ ਝਾੜੂ ਵਾਲਿਆਂ